सुपने ਤਾਂ ਹਰ ਇੱਕ ਬੰਦਾ ਦੇਖਦਾ ਹੈ ਮੈਂ ਵੀ ਬਹੁਤ ਦੇਖੇ ਨੇ ਮੇਰਾ ਸੁਪਨਾ ਇਹੀ ਹੈ ਨਾ ਸੁਪਨਿਆਂ ਨੂੰ ਪੂਰਾ ਕਰਨਾ ਜਦੋਂ ਬਾਪੂ ਦੇ ਕੁੜਤੇ ਨੂੰ ਟਾਕੀਆਂ ਲੱਗੀਆਂ ਦੇਖੀਆਂ ਤੇ ਬੇਬੇ ਦੀ ਇੱਕੋ ਚੁੰਨੀ ਤਾਰ ਤੇ ਸੁੱਕਣੀ ਪਈ ਦੇਖੀ